पिछे ਫਿਰਦਾ ਜਵਾਨੀ ਮੁੰਡਾ ਗਾਲਦਾ ਤੇਰੀ ਜੋ ਸਿਆਲਾ ਵਾਲੀ ਹੀ ਹੀਰ ਮੁੰਡਾ ਪਾੜਦਾ ਤੇਰੇ ਪਿੱਛੇ ਫਿਰਦਾ ਜਵਾਨੀ ਮੁੰਡਾ ਗਾਲਦਾ ਤੇਰੇ ਜੋ ਸਿਆਲਾ ਵਾਲੀ ਹੀਰ ਮੁੰਡਾ ਪਾੜਦਾ ਕਦੋਂ ਕੱਟ ਕਰਨੀ ਦਿਲਾਂ ਦੀ ਦੂਰੀ ਐ ਕਦੋਂ ਤੇਰੇ ਤੇ ਮੇਂ ਜੀ ਆਉਂਦਾਂ ਉੱਚੇ ਨੀਚੇ ਵਿੱਚ ਗੱਲਬਾਤ ਪੂਰੀ ਐ ਇਕ ਤੇਰੇ ਨਾਲ ਕਿਰੇ ਤੇ ਮੇਂ ਜੀ ਆਉਂਦਾਂ ਉੱਚੇ ਨੀਚੇ ਵਿੱਚ ਗੱਲਬਾਤ ਪੂਰੀ ਐ ਜਾਂਦੇ ਨਹੀਂ ਉਹ ਗੱਭਰੂ ਤਾਂ ਤੇਰੇ ਨਾਲ ਘਰੇ ਦੇ ਮੇਜ ਆਉਂਦਾ ਖਰੇ ਦੇ ਵਿੱਚ ਆਉਂਦਾ ਨਾ